ਫੱਦਲ ਸ਼ੀਸ਼ੇ ਜਹੇ ਸਾਫ ਨੇ ਪਾਵੇਂ ਸ਼ਕਲਾਂ ਦੇ ਪੱਕਿਆਂ ਸਾਥੋਂ ਸ਼ੁਰੂ ਹੋਣ ਬਾਜ਼ੀਆਂ ਅਸੀਂ ਹੁਕਮਾਂ ਦੇ ਅੱਕਿਆਂ ਸਾਨੂੰ ਆਉਂਦਾ ਚ ਨਾ ਜਾਣੀ ਬੱਲੀਏ ਥੱਕ ਕੇ ਜਮੈਂਦੇ ਜੱਟ ਨੀ ਓਏ ਜ਼ਿੰਦਾਬਾਦ ਰਹਿਣ ਮਿਲਿਆਰੀਆਂ ਜਿੰਨਾ ਕਰਕੇ ਦਿਉਂਦਾ ਜੱਟ